ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਮੌਜੂਦ ਹਾਂ ਪਟਿਆਲਾ ਦੇ ਉਸ ਬੱਸ ਸਟੈਂਡ ਦੇ बस ਤੁਹਾਨੂੰ ਬੱਸ ਸਟੈਂਡ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬੁਲਦੇ ਉੱਪਰ ਤੋਂ ਤੁਸੀਂ ਦੇਖ ਸਕਦੇ ਹੋ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਬੱਸਾਂ ਸਵਾਰੀਆਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਤੰਗ ਉਪਰੇ ਸ਼ਾਨ ਹੋਰੀਆਂ ਗੱਲਬਾਤ ਵੀ ਕਰਾਵਾਂਗੇ ਸਵਾਰੀਆਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਔਰ ਤੁਹਾਡੀ मुद्दा ਹੈ ਕੀ ਨਹੀਂ ਇਹ ਤੁਹਾਡੀ ਸਾਰੀ ਗੱਲਬਾਤ ਕਰਾਵਾਂਗੇ ਅਸੀਂ ਸਵਾਰੀਆਂ ਨਾਲ ਵੀ ਗੱਲਬਾਤ ਕਰਾਵਾਂਗੇ ਇਹ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਜੋ ਜਿੱਥੇ ਸਵਾਰੀਆਂ ਵੱਲੋਂ ਤੰਗ ਪਰੇਸ਼ਾਨ ਹੋ ਰਹੀਆਂ ਸਵਾਰੀਆਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੱਸ ਸਟੈਂਡ ਪੁਲ ਦੇ ਬਾਹਰ ਦੀਆਂ ਤਸਵੀਰਾਂ ਆਪ ਦੇਖ ਸਕਦੇ ਹੋ ਜਿੱਥੇ ਪ੍ਰਦਰਸ਼ਨ ਕਰ ਰਹੀਆਂ ਸੋ ਪਰੇਸ਼ਾਨ ਹੋ ਰਹੀਆਂ ਤੰਗ ਪਰੇਸ਼ਾਨ ਹੋ ਰਹੀਆਂ ਸੋ ਮੁਲਾਜ਼ਮ ਵੀਰ ਵੀ ਆਪਣੀ ਡਿਊਟੀ ਵਕੂਬੀ ਨਿਭਾ ਰਹੇ ਸੋ ਦੇਖ ਸਕਦੇ ਹੋ ਕੁੱਲ ਦੇ ਬਾਹਰ ਦੀਆਂ ਤਸਵੀਰਾਂ ਜਿਹੜਾ ਤੁਹਾਨੂੰ ਪਟਿਆਲਾ ਦੇ ਬਾਹਰ ਦੀਆਂ ਦਿਖਾ ਰਹੇ ਆ ਇਹ ਲਾਈਵ ਤਸਵੀਰਾਂ ਆਪ ਜੀ ਦੇਖ ਰਹੇ ਹੋ ਤੁਹਾਨੂੰ ਬਾਹਰ ਮੁਲਾਜ਼ਮਾਂ ਦੇ ਅੰਦਰ ਦੀਆਂ ਬਾਹਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਸੋ ਇਹ ਮੁਲਾਜ਼ਮ ਵੀਰ ਵਕੂਬੀ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਤੁਹਾਨੂੰ ਬਾਹਰ ਅੰਦਰ ਮੁਲਾਜ਼ਮਾਂ ਨਾਲ ਵੀ ਗੱਲਬਾਤ ਜਾਉ ਤੁਸੀਂ ਇਹ ਲਾਈਵ ਤੁਸੀਂ ਇਹਨਾਂ ਦੇਖ ਰਹੇ ਹੋ ਪੰਜਾਬੀ के ਚੈਨਲ ਦੇ ਉੱਪਰ ਜਿੱਥੇ ਚੌਂਕ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਬੱਸਾਂ ਬੱਸ ਸਟੈਂਡ ਤੋਂ ਬਾਹਰ ਹੀ ਸਟਾਪੇਜ ਕਰਵਾਈਆਂ ਜਾ ਰਹੀਆਂ ਹਨ ਬੱਸ ਸਟੈਂਡ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਚੌਂਕ ਦੀਆਂ ਤਸਵੀਰਾਂ ਵੀਰ ਨੂੰ ਕਹਾਂਗਾ ਕੈਮਰਾ ਮਾਰਕੀਟ ਦੇ ਲਾਈਵ ਤੁਸੀਂ ਵੀਰ ਅੱਗੇ ਦਿਖਾ ਦਿੱਤੀ ਹੈ ਜਾਨ ਅਤੇ ਸਵਾਰੀਆਂ ਦੀਆਂ ਸਵਾਰੀਆਂ ਤੰਗ ਪਰੇਸ਼ਾਨ ਹੋ ਰਹੀਆਂ असी ਤੁਹਾਨੂੰ ਅੰਦਰ ਮੁਲਾਜ਼ਮਾਂ ਨਾਲ ਗੱਲਬਾਤ ਕਰਾਵਾਂਗੇ ਪੂਰੀ ਜਾਣਕਾਰੀ ਕਰਾਵਾਂਗੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਜਿੱਥੇ ਸਲਾਮਾਂ ਸਲਾਮਾਂ ਸਰ ਨਹੀਂ ਅੰਦਰ ਕੋਈ ਨਹੀਂ ਜਾਉਂਦਾ ਜੋ ਜਿੱਥੇ ਮੁਲਾਜ਼ਮ ਵਰਗ ਵੱਲੋਂ ਕਾਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੋ ਇਹ ਲਾਈਵ ਤਸਵੀਰਾਂ ਤੁਹਾਨੂੰ ਬਾਹਰ ਦੀਆਂ ਦਿਖਾ ਰਹੇ तो ਵੀਰਾਂ ਨੂੰ भी ਵੀ ਪੁੱਛਾਂਗੇ ਕਿ ਕੀ ਕਾਰਨ ਰਹੇ ਨੇ ਸੋ ਮੁਲਾਜ਼ਮਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੰਜਾਬ 36 ਖਬਰ ਚੈਨਲ ਦੇ ਉੱਪਰ ਬੱਸ ਸਟੈਂਡ ਦੇ ਬਾਹਰ ਦੀਆਂ ਇਹ ਲਾਈਵ ਤਸਵੀਰਾਂ ਸੋ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ ਜੀ ਪਰ ਉਹਦੇ باوجود ਵੀ ਉਹਨਾਂ ਨੂੰ ਕੋਈ ਕੁਝ ਪੈਸਾ ਨਹੀਂ ਮਿਲਿਆ ਆਮ ਆਦਮੀ ਪਾਰਟੀ ਤਾਂ ਕਹਿੰਦੀ ਹੈ ਅਸੀਂ ਗਰੀਬਾਂ ਦੀ ਸਰਕਾਰ ਆ ਮੁਲਾਜ਼ਮਾਂ ਦੀ ਸਰਕਾਰ ਆ ਸਾਰਿਆਂ ਨੂੰ ਕਿਸੇ ਨੂੰ ਨਹੀਂ ਕੀਤਾ ਜਾਏਗਾ ਸੋ ਕੀ ਲੱਗਦਾ ਤੁਹਾਨੂੰ ਇਹ ਤਾਂ ਇਹ ਨਾ ਆਮ ਆਵੀ ਪਾਰਟੀ ਨਾ ਗਰੀਬਾਂ ਦੀ ਹੈ ਇਹ ਤਾਂ ਆਪਣੀ ਆਪ ਆਪ ਦੀ ਉਹ ਪਾਰਟੀ ਹੈ ਇਹ ਕਿਸੇ ਦੀ ਨਹੀਂ ਕਿਸੇ ਨੂੰ ਇਹਨੇ ਅੱਜ ਤੱਕ ਕਿਸੇ ਦਾ ਇਹਨੇ ਚੰਗਾ ਨਹੀਂ ਕੀਤਾ ਜਿੰਨੇ ਵੀ ਇਹਦੇ ਵਾਅਦੇ ਤੇ ਸਾਰੇ ਵਾਅਦੇ ਤੋਂ ਇਹ ਮੁਕਰੀ ਬੈਠੀ ਹੈ ਕੋਈ ਵੀ ਇਹਨੇ ਮਤਲਬ ਨਹੀਂ ਕੀਤਾ ਤੁਹਾਡਾ ਮਲਾਜਮ ਹੋ ਜੀ ਇੱਥੇ ਸੋ ਸਾਡੇ ਨਾਲ ਵੀਰ ਮਲਾਜਮ ਸਨ ਅਸੀਂ ਹੋਰ ਵੀ ਤੁਹਾਡੀ ਗੱਲਬਾਤ ਕਰਾਵਾਂਗਾ ਵੀਰਾਂ ਨਾਲ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਵੀਰਾਂ ਮਲਾਜਮ ਵਰਗ ਤਸਵੀਰ ਖੜੇ ਨੇ ਜੀ ਸਤਿ ਸ੍ਰੀ ਅਕਾਲ ਜੀ ਕੀ ਕਹੋਗੇ ਜੋ ਤੁਸੀਂ ਤਨਖਾਹ ਪ੍ਰਦਰਸ਼ਨ ਕਰ ਰਹੇ ਜੀ ਤਨਖਾਹ ਪ੍ਰਦਰਸ਼ਨ ਜੀ ਤਨਖਾਹਾਂ ਦੇ ਰਿਗਾਰਡਿੰਗ ਤਨਖਾਹ ਪ੍ਰਦਰਸ਼ਨ ਆ ਤਨਖਾਹਾਂ ਜਿਹੜੀਆਂ ਨੇ ਅੱਜ 21 ਤਰੀਕ ਹੋ ਗਈ ਆ ਪਿਛਲੇ ਮਹੀਨੇ ਦੀ ਤਨਖਾਹ 18 ਤਰੀਕ ਨੂੰ ਮਿਲੀ ਸੀ ਇਸ ਮਹੀਨੇ 17 8 ਅੱਜ 21 ਤਰੀਕ ਹੋ ਗਈ ਅਜੇ ਤੱਕ ਮੈਨੇਜਮੈਂਟ ਨੂੰ ਕੋਈ ਤਨਖਾਹ ਦਾ ਚਿਤ ਜਿਤਾ ਨਹੀਂ ਇਹਦਾ ਕਾਰਨ ਜਿਹੜਾ ਆ ਇਹ ਹੈਗਾ ਸਰਕਾਰ ਵਾਲਾ ਸਾਡੀ 250 ਕਰੋੜ ਰੁਪਏ ਦੀ ਜਿਹੜੀ ਆ ਲੈਣਦਾਰੀ ਉਹ ਪੈਂਡਿੰਗ ਹੈ ਸਰਕਾਰ ਲੜਲਪੇ ਲਾ ਕੇ ਸਾਢੇ 3 ਮਹੀਨੇ ਹੋ ਗਏ ਆ ਜਦੋਂ ਦੀ ਸਰਕਾਰ ਆਈ ਆ 1 ਰੁਪਈਆ ਇਹਨੇ ਅਜੇ ਤੱਕ ਪੀਆਰਟੀਸੀ ਨੂੰ ਨਹੀਂ ਦਿੱਤਾ ਸਰਕਾਰ ਦੇ ਖਿਲਾਫ ਸਾਡਾ ਤਾਂ ਮੈਂ ਪ੍ਰਦਰਸ਼ਨ ਹੈ ਸਾਡੀ ਮੰਗ ਹੈ ਕਿ ਵਰਕਰ ਤਾਂ ਕੰਮ ਕਰਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੀ ਮਿਹਨਤ ਉਹਦਾ ਬਣਦਾ ਹੱਕ ਦੇ ਦਿੱਤਾ ਜਾਵੇ। ਤੁਹਾਡੀ ਸਰਕਾਰ ਮੰਗਾਂ ਨਹੀਂ ਮੰਨਦੀ। ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦੇ ਵੱਡੇ ਵੱਡੇ ਦਾਅਵੇ ਨੇ ਵੱਡੇ ਵੱਡੇ ਕਰਦੇ ਨੇ ਵੀ ਸਾਡੇ ਵੱਲੋਂ ਕੋਈ ਕੋਈ ਗਰੀਬ ਦੀ ਕੋਈ ਮਜ਼ਦਮ ਦੀ ਮਜ਼ਦਮ ਵਰਗ ਦੀ ਕਿਸੇ ਦੀ ਵੀ ਮਤਲਬ ਕੋਈ ਪੈਨਸ਼ਨ ਕੋਈ ਫੀਸ ਜਾਂ ਕੁਝ ਵੀ ਨਹੀਂ ਹੋਏਗਾ। ਮਤਲਬ ਸਾਰਿਆਂ ਦਾ ਗ੍ਰੀਨ ਪੈਨ ਹਰਾ ਪੈਨ ਚਲਾਇਆ ਜਾਏਗਾ। ਕੀ ਲੱਗਦਾ ਤੁਹਾਨੂੰ ਜੇ ਤੱਕ ਤੁਹਾਡੀਆਂ ਮੰਗਾਂ ਨਹੀਂ ਪੂਰੀ ਹੁੰਦੀਆਂ ਤੁਸੀਂ ਦੇਖੋ ਜੀ ਇਹ ਤਾਂ ਸਾਰੀਆਂ ਕਾਗਜ਼ੀ ਗੱਲਾਂ ਨੇ। ਜੀ ਕਾਗਜ਼ਾਂ ਦੇ ਵਿੱਚ ਤਾਂ ਬਹੁਤ ਕੁਝ ਹੋ ਰਿਹਾ। ਪ੍ਰੈਕਟੀਕਲ ਗਰਾਊਂਡ ਤੇ ਆ ਕੇ ਦੇਖੋ। ਮੁਲਾਜ਼ਮਾਂ ਨੂੰ ਪੁੱਛੋ ਆਮ ਵਰਕਰ ਨੂੰ ਪੁੱਛੋ ਬਾਹਰ ਜਾ ਕੇ ਕਿਸਾਨਾਂ ਨੂੰ ਪੁੱਛੋ ਜੀ ਇਹਨਾਂ ਨੇ ਮੂੰਗੀ ਦੀ ਦਾਲ ਤੇ ਐਮਐਸਬੀ ਦੇੰਦੀ ਗੱਲ ਕੀਤੀ ਆ ਕਿਸਾਨ ਵਿਚਾਰੇ ਰੋਲਦੇ ਫਿਰਦੇ ਕੁਝ ਨਹੀਂ ਮਿਲਦਾ ਵਰਕਰਾਂ ਨੂੰ ਤਨਖਾਹ ਨਹੀਂ ਮਿਲਦੀਆਂ ਇਹ ਸਭ ਜੀ ਕਹਿੰਦੀਆਂ ਗੱਲਾਂ ਨੇ ਕਾਗਜ਼ਾਂ ਦੇ ਵਿੱਚ ਤਾਂ ਬਹੁਤ ਕੁਝ ਹੋ ਰਿਹਾ ਪ੍ਰੈਕਟੀਕਲ ਕੁਝ ਨਹੀਂ ਹੈਗਾ ਇਸ ਡੇਢ ਚ ਤੁਸੀਂ ਪੰਜਾਬ ਸਰਕਾਰ ਤੋਂ ਕੀ ਕਹਿਣਾ ਚਾਹੋਗੇ ਲੋਕਾਂ ਦੇ ਵਿੱਚ ਆਮ ਲੋਕਾਂ ਵਾਸਤੇ ਕੰਮ ਕੀਤਾ ਜਾਵੇ ਕੱਲੀ ਬਸ ਜਿਹੜੀ ਕਠਪੁਤਲੀ ਬਣੀ ਹੋਈ ਆ ਸਰਕਾਰ ਜਾਂ ਕੋਲੋਲਾ ਕਰਨ ਵਾਲੀ ਸਰਕਾਰ ਤੋਂ ਪਰੇ ਹੋ ਕੇ ਤੇ ਪ੍ਰੈਕਟੀਕਲ ਜਿਹੜਾ ਕੰਮ ਕਰੇ ਆਪਕੋ ਕਿਹਾ ਜਾ ਰਿਹਾ ਹੈ ਸਰਕਾਰ ਪੁਤਲਾ ਤੁਸੀਂ ਦੇਖ ਸਕਦੇ ਹੋ ਪੁਕਰੇ ਨੇ ਸਰਪੰਚੀ ਸੇਪਾਤ ਨੂੰ ਮੁੱਖ ਮੰਤਰੀ ਦਾ ਕਰੇ ਸੇਪਾਤ ਹਾਏ ਹਾਏ ਹਾਏ ਹਾਏ ਸਰਕਾਰ ਬੰਨ ਹਏ ਹਏ ਹਏ ਹਏ ਪੰਜ ਨਹੀਂ ਦਿੰਦਾ ਹਏ ਹਏ ਹਏ ਹਏ ਬਬਕੇ ਬਿੱਤਾ ਹਏ ਹਏ ਹਏ ਹਏ ਤਨਗਾ ਪੰਜੰਜਾ ਸਸੀ ਕਾ ਜੀ ਸਾਲੀਬਾ ਸਾਹਿਬ ਕੀ ਕਹੋਗੇ ਜੀ ਜੋ ਅੱਜ ਸਤਨਾ ਪ੍ਰਦਰਸ਼ਨ ਕੀਤਾ ਕਰ ਰਹੇ ਦੇਖੋ ਜੀ ਅੱਜ ਜਿਹੜਾ ਇਹ ਪ੍ਰੋਟੈਸਟ ਹੋਇਆ ਗੇਟ ਦੇ ਸਾਹਮਣੇ ਪਟਿਆਲੇ ਵਿਖੇ ਇਹ ਬੜੀ ਵੱਡੀ ਅਨਸਰਦੀ ਲੋੜ ਦੇ ਵਿੱਚੋਂ ਉਪਜਿਆ ਹੋਇਆ ਸੰਕਟ ਹੈ ਪੀਆਰਟੀਸੀ ਦੇ ਵਰਕਰਾਂ ਨੂੰ ਪਿਛਲੇ ਮਹੀਨੇ ਵੀ 15 ਤਰੀਕ ਨੂੰ ਤਨਖਾਹ ਮਿਲੀ 21 ਤਰੀਕ ਹੋ ਗਈ ਨਾ ਤਨਖਾਹ ਮਿਲੀ ਨਾ ਪੈਨਸ਼ਨ ਮਿਲੀ ਨਾ ਕਿਸੇ ਨੂੰ ਮੈਡੀਕਲ ਸਹੂਲਤਾਂ ਦਾ ਕੋਈ ਪੈਸਾ ਮਿਲ ਰਿਹਾ ਨਾ ਕਿਸੇ ਨੂੰ ਸੇਵਾ ਮੁਕਤੀ ਦੇ ਬਕਾਇਆ ਮਿਲ ਕੀ ਕਰ ਰਹੇ ਹੈ ਕੀ ਕਰ ਰਹੀ ਹੈ ਸਰਕਾਰ ਉਹਦਾ ਕਾਰਨ ਇਹ ਹੈ ਜੀ ਸਰਕਾਰ ਮੁਫਤ ਸਫ਼ਰ ਕਈ ਕੀ ਵਰਕਰਾਂ ਨੂੰ ਦਿੱਤਾ ਹੋਇਆ ਉਹਨਾਂ ਨੇ ਜੀ ਜੀ ਜੀ ਕਰੋੜ ਰੁਪਏ ਸਰਕਾਰ ਵੱਲ ਜਮ੍ਹਾਂ ਹੋਇਆ ਪਿਆ ਉਹਨਾਂ ਨੇ ਇਹ ਕਿਹਾ ਹੈ ਸੀ ਮੁਫਤ ਸਫ਼ਰ ਦੇਣ ਵੇਲੇ ਤੇ 15 ਦਿਨਾਂ ਬਾਅਦ ਇਹ ਪੈਸੇ ਪੀਆਰਟੀਸੀ ਨੂੰ ਦਿੱਤੇ ਜਾ ਕੇ ਕਰਨਗੇ ਹਾਲੇ ਤੱਕ ਬਲ 250 ਕਰੋੜ ਜੀ ਜਮ੍ਹਾਂ ਹੋ ਗਿਆ ਧੰਨਵਾਦ ਕਰ ਲੈਂਦੇ ਆ ਤੇ ਉਹ ਸਰਕਾਰ ਨੇ ਹਾਲੇ 250 ਕਰੋੜ ਦੇ ਵਿੱਚੋਂ ਕੋਈ ਪੈਸਾ ਪੀਆਰਟੀਸੀ ਨੂੰ ਨਹੀਂ ਦਿੱਤਾ ਜਿਸ ਕਰਕੇ ਸੰਕਟਾਇਆ ਖੜਾ ਹੈ ਤੇ ਅਸੀਂ ਸਰਕਾਰ ਨੂੰ ਮੰਗ ਪੱਤਰ ਭੇਜ ਲੇ ਡੈਪੂਟੇਸ਼ਨ ਮੈਨੇਜਮੈਂਟ ਨੂੰ ਮਿਲ ਲੇ ਤੋ ਇਸ ਰੋਸ ਵਜੋਂ ਜਿਹੜਾ ਇਹ ਐਕਸ਼ਨ ਹੋਇਆ ਔਰ ਇਹਦੇ ਨਾਲ ਹੀ ਸਾਡਾ ਇੱਕ ਬਠਿੰਡੇ ਚ ਸਕੈਂਡਲ ਹੋਇਆ ਟਿਕਟ ਮਸ਼ੀਨਾਂ ਦਾ ਬਹੁਤ ਵੱਡਾ ਜਿਹਦੇ ਚ ਜਨਰਲ ਮੈਨੇਜਰ ਵੀ ਇਨਵੋਲ ਹੈ ਉਹ ਵੀ ਸਾਡੀ ਪ੍ਰਭੂਖ ਮੰਗ ਹੈ ਇਹਦੇ ਨਾਲ ਵੀ ਉਹਨੂੰ ਮੁਅਤਲ ਕਰਕੇ ਜਿਹੜਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਰਮਨ ਸ਼ਰਮਾ ਤੇ ਉਹਨੂੰ ਅੱਜ ਤੱਕ ਮਹੀਨਾ ਹੋ ਗਿਆ ਸਕੈਂਡਲ ਹੋਏ ਨੂੰ ਹਾਲੇ ਤੱਕ ਉਹ ਮੈਨੇਜਮੈਂਟ ਨੇ ਉਹਨੂੰ ਛੇੜਿਆ ਨਹੀਂ ਉ ਭਗਵੰਤ ਮਾਨ ਜੀ ਦਾਅਵੇ ਕਰੀ ਜਾਂਦੇ ਵੀ ਮੈਨੂੰ ਤਾਂ ਲੱਗਦਾ ਵੀ ਅਫਸਰ ਡਰਦੇ ਨਹੀਂ ਹਨ ਭਗਵੰਤ ਮਾਨ ਤੋਂ ਅਬ ਨਿਰੰਤਰ ਕੰਮ ਚੱਲ ਰਿਹਾ ਪੰਜਾਬ ਹੋ ਸਕਦਾ 50 ਕਰੋੜ ਦਾ ਵੀ ਉਹ ਸਕੈਂਡਲ ਹੋ ਜੇ ਸੋ ਇਹ ਮੈਂ ਜਿਵੇਂ ਕਿਲੋਮੀਟਰ ਸਕੀਮ ਦੇ ਗੱਡੀਆਂ ਵੀ ਅਸੀਂ ਕਹਿੰਨੇ ਫੇਸ ਆਊਟ ਕਰੋ ਵੀ ਜਮੇ ਸਰਕਾਰੀ ਗੱਡੀਆਂ ਆਪਦੀਆਂ ਪਾਓ 1992 ਦੀ ਪੈਨਸ਼ਨ ਸਕੀਮ ਤੋਂ ਜਿਹੜੇ ਬਜ਼ੁਰਗ ਰਹਿ ਗਏ 3 400 ਉਹਨਾਂ ਨੂੰ ਪੈਨਸ਼ਨ ਦਿਓ। ਠੇਕੇਦਾਰੀ ਪ੍ਰਬੰਧ ਦੇ ਤਹਿਤ ਜੋ ਤੁਸੀਂ ਵਾਅਦੇ ਕੀਤੇ ਹੋਏ ਰਹੇ ਭਗਤ ਸਿੰਘ ਦੇ ਜਾ ਕੇ ਸਵਾਂ ਖਾਧੀਆਂ ਨੇ ਪਿੰਡ ਜਾ ਕੇ ਵੀ ਪੱਕੀਆਂ ਨੌਕਰੀਆਂ ਹੋਣਗੀਆਂ ਸਾਰੇ ਪੱਕੇ ਹੋਣਗੇ। ਅੱਜ ਭਗਵੰਤ ਮਾਨ ਜੀ ਦਾ ਮੂੰਹ ਜਿਹੜਾ ਜਮਲ ਗਿਆ ਇਹਨਾਂ ਵਾਸਤੇ ਬੋਲਦੇ ਨਹੀਂ। ਹੋਰ ਵੀ ਲੋਕ ਵਿਰੋਧੀ ਕਦਮ ਉਹਨਾਂ ਨੇ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਚੱਕੇ ਹੋਏ ਨੇ ਉਹਨਾਂ ਨੂੰ ਅੱਗੇ ਵਧਾਇਆ ਉਹਨਾਂ ਨੇ ਕੋਈ ਕਦਮ ਠੀਕ ਨਹੀਂ ਕੀਤਾ। ਚਾਹੇ ਮਿਨੀਮਮ ਵੇਜ ਹੋਵੇ ਉਹੀ ਕੰਨਮੇ ਸੋ ਚੱਲ ਰਹੀ ਹੈ। ਕੋਈ ਰੋਜ਼ਗਾਰ ਸਿਰਜਣ ਦੀ ਗੱਲ ਹੋਵੇ ਕੁਝ ਵੀ ਉਹਨਾਂ ਨੇ ਮਤਲਬ ਕੀਤਾ ਤੇ ਨਾ ਉਹ ਲੋਕਾਂ ਨੂੰ ਪੀੜਤ ਲੋਕਾਂ ਨੂੰ ਮਿਲ ਵੀ ਨਹੀਂ ਰਹੇ ਸਮੱਸਿਆਵਾਂ ਸੁਣ ਵੀ ਨਹੀਂ ਰਹੇ ਸੋ ਇਹ ਇਹ ਮਹੀਨੇ ਤਨਖਾਹਾਂ ਨਹੀਂ ਮਿਲੀਆਂ ਔਰ ਤੁਹਾਨੂੰ ਲੱਗਦਾ ਨਹੀਂ ਵੀ ਮਤਲਬ ਜੋ ਸੁਵਿਧਾ ਸੁੱਖ ਸੁਵਿਧਾ ਵਾਹੇ ਸਵਾਰੀਆਂ ਨੂੰ ਦਿੰਦੇ ਨੇ ਪਰ ਤੁਹਾਡਾ ਆਪਣੇ ਖਜ਼ਾਨੇ ਚੋਂ ਦੇਣਾ ਚਾਹੀਦਾ ਸਰਕਾਰ ਨੂੰ ਸਰਕਾਰ ਨੂੰ ਜਿਵੇਂ ਗ੍ਰੀਨ ਪੈਨ ਦੀ ਗੱਲ ਕੀਤੀ ਸੀ ਗ੍ਰੀਨ ਪੈਨ ਚੱਲੇਗਾ ਉਹਦੇ ਅਸੀਂ ਅਸੀਂ ਕਮਾਜ ਦੇ ਲੋੜਵੰਦ ਵਰਗਾਂ ਨੂੰ ਸਹੂਲਤ ਦੇਣ ਦੇ ਖਿਲਾਫ ਨਹੀਂ ਹਾਂ ਪਰ ਸਰਕਾਰ ਇਹਨੂੰ ਵੋਟਾਂ ਵਟੋਰਨ ਦਾ ਇੱਕ ਝੂਠਾ ਨਾਰੇਬਾਜੀ ਨਾ ਕਰੇ ਕਿ ਇੱਕ ਦੀ ਜੇਬ ਚੋਂ ਕੱਢ ਕੇ ਇਹਨਾਂ ਲੋਕਾਂ ਦੇ ਚੁੱਲ੍ਹੇ ਠੰਡੇ ਕਰਕੇ ਸਾਡੀਆਂ ਜੇਬਾਂ ਚੋਂ ਕੱਢ ਕੇ ਪੈਸੇ ਜੇ ਸਰਕਾਰ ਆਪ ਦੇ ਵੋਟਾਂ ਵਟੋਰਨ ਦਾ ਸਾਧਨ ਬਣਾਉਂਦੀ ਹੈ ਐਲਾਨਾਂ ਦੇ ਨਾਲ ਤਾਂ ਸਰਕਾਰ ਦੀ ਨੈਤਿਕਤਾ ਦੇ ਵਿੱਚ ਫਰਕ ਹੈ ਮੈਂ ਸਮਝਦਾ ਉਹਦੀ ਮੋਰਲ ਡਿਊਟੀ ਬਣਦੀ ਹੈ ਵੀ ਉਹ ਖਜ਼ਾਨੇ 'ਚ ਪ੍ਰਬੰਧ ਕਰੇ ਵੀ ਆਸੂਲਤਾਂ ਦੇਵਾਂਗੇ ਤੇ ਜਿਹੜੇ ਆਧਾਰੇ ਨੂੰ ਦੇਵਾਂਗੇ ਉਹ ਸਾਧਾਰੇ ਨੂੰ ਪੈਸੇ ਦੇਵਾਂਗੇ ਉਹ ਨਹੀਂ ਦੇ ਰਹੇ 15 ਦਿਨ ਦਾ ਹੁਕਮ ਕੀਤਾ ਹੋਇਆ ਵੀ 15 ਦਿਨ ਬਾਅਦ ਮੁਫਤ ਸਫ਼ਰ ਵਾਲੇ ਪੈਸੇ ਮਿਲਿਆ ਕਰਨਗੇ ਪੀਆਰਟੀਸੀ ਨੂੰ ਪਰ 15 ਦਿਨ ਦੀ بجائے 25 ਕਰੋੜ ਮਹੀਨੇ ਦਾ ਲਾ ਲਓ ਤੁਸੀਂ 25 ਛਿਗਾ 150 8 10 10 ਮਹੀਨਿਆਂ ਦੇ ਪੈਸੇ ਮਤਲਬ ਸਮਝ ਲਓ ਇੱਕ ਤਰ੍ਹਾਂ ਦੇ ਪੀਆਰਟੀਸੀ ਨੂੰ ਨਹੀਂ ਮਿਲੇ ਜਿਹੜਾ ਖਮਿਆਜਾ ਪੀਆਰਟੀਸੀ ਵਰਕਰ ਭੁਗਤ ਰਹੇ ਨੇ ਪੈਨਸ਼ਨਰ ਬਜ਼ੁਰਗ ਭੁਗਤ ਰਹੇ ਨੇ ਜਿਹੜੇ ਬਿਮਾਰੀਆਂ ਨਾਲ ਜੂਝ ਰਹੇ ਨੇ ਉਹਨਾਂ ਲੋਕਾਂ ਦੀ ਅਵਾਜ਼ਾਰੀ ਦੇ ਵਿੱਚੋਂ ਇਹ ਸਾਰਾ ਕੁਝ ਹੋ ਰਿਹਾ ਆਪ ਜੀ ਨੇ ਸੀਐਮ ਭਗਵੰਤ ਸਿੰਘ ਦੀ ਗੱਲ ਕਰੀ ਦੀ ਗੱਲ ਕੀਤੀ ਹੋਈ ਹੈ ਤੁਹਾਡੀ ਗੱਲ ਕੀਤੇ ਨਾਲ ਕਰੀ ਜੀ ਭਗਵੰਤ ਮਾਨ ਜੀ ਤਾਂ ਕਿਤੇ ਉਹਨਾਂ ਦਾ ਦਰਸ਼ਨ ਅਖਬਾਰਾਂ ਦੇ ਰਾਹੀਂ ਵੀ ਸੁਨੇਹੇ ਨੇ ਉਹ ਤਾਂ ਸਾਨੂੰ ਤਾਂ ਸਾਨੂੰ ਦਸ ਧਰਨੇ ਬਾਹਰ ਦੇ ਪੂਰੇ ਲੱਗੇ ਹੋਏ ਨੇ ਉਹਨਾਂ ਨੇ ਕਿਸੇ ਨੂੰ ਨਹੀਂ ਤੱਕ ਕਿਹਾ ਵੀ ਆ ਗੱਲ ਕਰਦੇ ਤੁਹਾਡੇ ਨਾਲ ਇੱਕ ਕੋਈ ਤਹਿਸੀਲਦਾਰ ਜਾਂ ਕੋਈ ਹੋਰ ਮੰਗ ਪੱਤਰ ਲੈ ਜਾਵੇ ਮੰਗ ਪੱਤਰ ਘੁਰਲ ਸੋ ਮੇਰਾ ਖਿਆਲ ਹੈ ਭਗਵੰਦ ਮਾਨ ਜੀ ਦੀ ਇਹ ਆਦਤ ਦੇ ਵਿੱਚ ਸ਼ਾਮਲ ਨਹੀਂ ਹੈ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਕੋਈ ਹੱਲ ਕੱਢਣ ਦਾ ਕੋਈ ਉਸ ਪਾਸੇ ਨੂੰ ਕਦਮ ਚੱਕਣ ਦੀ ਉਹਨਾਂ ਦੀ ਨੀਤੀ ਨਹੀਂ ਹੈ ਜਿਹੜੀਆਂ 2 ਮਹੀਨੇ ਤੋਂ ਆਪ ਜੀ ਦੀਆਂ ਜੋ ਤਨਖਾਹਾਂ ਨਹੀਂ ਮਿਲ ਰਹੀਆਂ ਸੋ ਲੱਗਦਾ ਤੁਹਾਨੂੰ ਵੀ ਆਪਣਾ ਇਹ ਸਰਕਾਰਾਂ ਤੁਹਾਨੂੰ ਇਹ ਤਨਖਾਹਾਂ ਜੇ ਨਹੀਂ ਦਿੰਦੀਆਂ 2 ਮਹੀਨੇ ਹੋਰ ਨਹੀਂ ਦਿੰਦੀਆਂ ਤੁਹਾਡਾ ਕੀ ਅੱਗੇ ਕੋਈ ਜੀ ਸਾਡਾ ਸੰਰਸ਼ ਹੈ ਅਸੀਂ ਆਵਾਜ਼ ਪੁਲਾਉਨੇ ਆ ਅਸੀਂ ਇੱਕ ਪ੍ਰੈਸ਼ਰ ਬਣਾਉਨੇ ਆ ਸਮਾਜਿਕ ਪ੍ਰੈਸ਼ਰ ਵੀ ਇਹਨੂੰ ਲੋਕ ਪੁੱਛਣ ਵੀ ਇਹ ਤੂੰ ਤਾਂ ਕਹਿੰਦੇ ਮੈਂ ਗਰੀਬਾਂ ਦੇ ਪੱਖ ਦਾ ਐ ਤੇ ਕਿਰਤੀ ਨੂੰ ਜੇ ਉਹਦੀ ਕਿਰਤ ਦਾ ਮੁੱਲ ਨਹੀਂ ਮਿਲਦਾ ਤਾਂ ਇਹ ਵੱਡਾ ਪਾਪ ਸਰਕਾਰ ਵਾਸਤੇ ਕੋਈ ਨਹੀਂ ਹੁੰਦਾ ਸੋ ਅਸੀਂ 19 ਤਾਰੀਖ ਦੇ ਹੜਤਾਲ ਕਰ ਰਹੇ ਆ ਮੁਕੰਮਲ ਇੱਕ ਦਿਨ ਦੀ ਇੱਕ ਮਹੀਨਾ ਹੋਰ ਦੇ ਰਹੇ ਆ ਸਰਕਾਰ ਨੂੰ ਵੀ ਇਹ ਸਾਰਾ ਇਹਨੂੰ ਕੋਈ ਸਟੀਮ ਕਰੋ ਇਹਨੂੰ ਸਿਲਸਿਲੇਬਾਰ ਤਰੀਕੇ ਦੇ ਨਾਲ ਇਹਦਾ ਇੱਕ ਗਾਰੰਟੀ ਜਾਮਨੀ ਲਾਓ ਪਬਲਿਕ ਸੈਕਟਰ ਨੂੰ ਬਰਬਾਦ ਨਾ ਕਰੋ ਪਬਲਿਕ ਸੈਕਟਰ ਦੇ ਮੁਲਾਜ਼ਮਾਂ ਨੂੰ ਬਰਬਾਦ ਨਾ ਕਰੋ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਇਹ ਕਰ ਨਹੀਂ ਅਸੀਂ 19 ਤਾਰੀਖ ਨੂੰ ਹੀ ਮੁਕੰਮਲ ਹੜਤਾਲ ਕਰਾਂਗੇ ਉਸ ਤੋਂ ਪਹਿਲਾਂ ਜਲਸੇ ਮਜਾਰੇ ਜੋ ਵੀ ਸਭ ਤੋਂ ਐਕਸ਼ਨ ਹੋਣਗੇ ਅਸੀਂ ਕਰਾਂਗੇ ਲਾਸਟ ਦੇ ਵਿੱਚ ਜੋ ਤੁਸੀਂ ਧਰਨਾ ਪ੍ਰਦਰਸ਼ਨ ਕੀਤਾ ਜੀ ਇਹ 2 ਘੰਟੇ ਵਾਸਤੇ ਬੰਦ ਕੀਤਾ ਜਾਂ ਮਤਲਬ ਕਿੰਨੇ ਟਾਈਮ ਵਿੱਚ ਤੱਕ ਕੀਤਾ ਜੀ ਸਵਾ 1 ਘੰਟਾ ਚੱਲਿਆ ਜੀ ਸਾਰਾ ਘੰਟੇ ਵਾਸਤੇ ਹੋਇਆ ਜੀ ਉਸ ਤੋਂ ਬਾਅਦ ਖੋਲਤਾ ਸਵਾਰੀ ਆਪਦੀ ਬੰਜਲ ਤੇ ਜਾ ਰਹੇ ਲੋਕਾਂ ਤੋਂ ਅਸੀਂ ਮਾਫੀ ਮੰਗੇ ਜੇ ਕਿਸੇ ਨੂੰ ਪਰੇਸ਼ਾਨੀ ਹੋਈ ਹੈ ਤੇ ਇਹ ਅਸੀਂ ਕੋਈ ਅਚਾਨਕ ਨਹੀਂ ਕੀਤਾ ਸਰਕਾਰ ਨੂੰ ਆਗਾ ਕਰਦੇ ਕੋਈ ਇਸ਼ਤਿਹਾਰ ਕੋਈ ਬਿਨਾ ਵੱਡੀ ਪਬਲਿਸਿਟੀ ਤੋਂ ਬਿਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਦੀ ਮਜਬੂਰੀਆਂ ਨੂੰ ਉੱਠ ਕੇ ਆਏ ਨੇ ਤੇ ਲਾਈਵ ਤਸਵੀਰਾਂ ਬਸ ਸਟੈਂਡ ਪਟਿਆਲਾ ਦੇ ਬਾਹਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਿੱਥੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਸਵਾਰੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਕਰਦੇ ਆ ਇਹ ਲਾਈਵ ਤਸਵੀਰਾਂ ਪਟਿਆਲਾ ਦੇ ਬੱਸ ਸਟੈਂਡ ਦੇ ਬਾਹਰ ਦੀਆਂ ਜਿੱਥੇ ਸਵਾਰੀਆਂ ਪਰੇਸ਼ਾਨ ਸਵਾਰੀਆਂ ਸਵਾਰੀਆਂ ਨਾਲ ਸੋ ਸਵਾਰੀਆਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਇਹ ਬਾਹਰ ਪਰੇਸ਼ਾਨ ਹੋ ਰਹੀਆਂ ਸਵਾਰੀਆਂ ਜਿੱਥੇ ਤੁਹਾਡੀ ਗੱਲਬਾਤ ਗੜੂ ਬੋਲੋਗੇ ਜੀ ਰਾਹ ਕੇ ਜੀਆ ਬਾਗ ਵਾਲਾ ਨੇ ਆ ਬਰਨਾਲਾ ਬਰਨਾਲਾ ਸੋ ਇਹ ਲਾਈ ਸਵਾਰੀ ਜੋ ਹੈਗੇ ਮੁਲਾਜ਼ਮ ਉਹ ਸ਼ਾਇਦ ਗੱਲ ਕਰਨ ਦੇ ਵਿੱਚ ਅੰਤਰਸ਼ਟਰੀਆ ਸਵਾਰੀਆਂ ਪਰੇਚਾਨੀ ਚੇਲ ਲਈਆਂ ਨੇ ਔਰ ਗੱਲ ਕਰਨ ਦੇ ਫੂਟ ਚ ਨਹੀਂ ਆ ਸੋ ਕਿਸੇ ਦੀ ਪਰੇਸ਼ਾਨੀ ਕੋਈ ਸਮਝਦਾ ਨਹੀਂ ਹੈ ਸੋ ਮੁਲਾਜ਼ਮ ਕਰ ਰਹੇ ਅਸੀਂ ਤਾਂਗਾ ਸਵਾਰੀਆਂ ਕਰੀਆਂ ਅਸੀਂ ਤਾਂਗਾ ਸੋ ਇਹ ਲਾਈ ਸਿੱਧੀਆਂ ਤਸਵੀਰਾਂ ਤੁਹਾਨੂੰ ਇਹ ਫਾਸਟ ਸਟੈਂਡ ਪਟਿਆਲਾ ਦੇ ਬਾਹਰ ਤੋਂ ਦਿਖਾ ਰਹੇ ਸੀਗੇ ਜਿੱਥੇ ਪਟਿਆਲਾ ਦੇ ਬੱਸ ਸਟੈਂਡ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਹੋਇਆ ਮੁਲਾਜ਼ਮ ਵਰਗ ਵੱਲੋਂ ਜਿੱਥੇ ਕਿ ਉਹਨਾਂ ਨੂੰ 2 ਮਹੀਨੇ ਦੀਆਂ ਜੋ 2 ਮਹੀਨੇ ਤੋਂ ਉਹਨਾਂ ਨੂੰ ਬੰਦ ਹੀ ਪਏ ਬੰਦ ਹੀ ਮੁਲਾਜ਼ਮਾਂ ਦੇ ਜੋ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਸੋ ਉਸ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੋ ਇਹ ਲਾਈਵ ਤਸਵੀਰਾਂ ਦੇਖ ਰਹੇ ਸੀ ਤੁਸੀਂ ਪਟਿਆਲਾ